ਮਹਾਂਪੁਰ ਦੇ ਬਾਲ ਦੀ ਨੰਬਰ ਤੋਂ ਸੰਪਰਕ ਹੋ ਰਿਹਾ ਹੈ ਜਿਹੜੇ ਵਾਲੇ ਸੰਗੇ ਲੈ ਕੇ ਆ ਜਾ ਬਾਈ ਲੋਣੇ ਕੇ ਕੰਮ ਜਿਹੜਾ ਆ ਗਿਆ ਆ ਹੇਲਾ ਸਰਦਾਰ ਚੈਨਲ ਤੇ YouTube ਰਿਪੋਰਟਰ ਜਿਹੜਾ ਕਿਤੇ ਗਿਆ ਹੁੰਦੇ ਨੇ ਆਖੜੇ ਦੇ ਉੱਤੇ ਭਾਈ ਉਹ ਵਿਚਕਾਰ ਜਿਹੜਾ ਦੋ ਆ ਸਵੇਰ ਤੱਕ ਤਾਂ ਫਰੀ ਸੀਗੇ ਹੁਣ 100 ਦਾ ਕਰਤਾ ਲੈ ਲੋ ਭਾਈ ਜੀ 100 ਲੈ ਲੋ ਗੱਲ ਇਹ ਮਿਲਦੀ ਸਹੀ ਆ ਸਵੇਰ ਤੱਕ ਫਰੀ ਸੀਗੇ ਹੁਣ 100 ਦਾ ਕਰਤਾ रमा लोग तो की सोचते वीर सिंधु अमर रहे वीर सिंधु अमर रहे वीर सिंधु